ਹੈਲੋ ਜੱਸ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਂਗੀ ਹਵਾਈ ਜਾ ਜਾਂਦੀ ਸੈਰ ਕਰਨਗੀ ਮਾਪਿਆਂ ਨੂੰ ਸੁੱਖ ਦੇਂਗੀ ਨੋਟਾਂ ਦਾ ਬਿਸਤਰਾ ਵਿਛਾ ਕੇ ਸਾਇਆ ਕਰਨਗੀ ਪੰਜ ਸੌ ਦੇ ਨੋਟਾਂ ਦਾ ਲਵਾ ਦਈਏ ਤੈਨੂੰ ਇੱਕ ਕਰਕੇ ਜਾਣਾ ਬੋਲ ਵਚਨ ਕਰ ਗੁੱਸਾ ਤਾਂ ਨਹੀਂ ਕਰਨਗੀ ਓ ਹੈਲੋ ਤੁਸੀਂ ਕੌਣ ਬੋਲ ਰਹੇ ਹੋ ਬੁੱਲਾ ਕੀ ਜਾਣਾ ਮੈਂ ਕੌਣ ਆ ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ ਨਾ ਮੈਂ ਪੰਡਤ ਨਾ ਮੈਂ ਕਾਜੀ ਪਤਾ ਨਹੀਂ ਰੱਬ ਕਿਹੜਾ ਰੰਗਾ ਵਿਚਰਾਜੀ ਬੰਦਾ ساری ਉਮਰ ਮੈਂ ਮੈਂ ਕਰਦਾ ਮਰ ਜਾਂਦਾ ਮੈਂ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਕੋਈ ਗੁਰਦਾ ਡੜਾ ਭਲਾ ਤੇਰੀ ਜੈਜਾਕਾਰ ਹੋ ਜਾਣੀਆਂ ਤੈਨੂੰ ਸਿੰਗੀ ਪਿੰਗ ਤਣਿੰਗੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਪੂਟੀ ਦੇ ਦਈਏ ਫਿਰ ਮੰਨੇ ਬਾਬਿਆਂ ਨੂੰ ਪਹਿਲੇ ਦੱਸੋ ਤੁਸੀਂ ਮੇਰਾ ਨੰਬਰ ਕਿਥੋਂ ਲਿਆ ਗੁੱਸਾ ਖਾਗੀ ਲੱਗਦੀ ਹੈ ਗੁੱਸਾ ਨਾ ਕਰ ਗੁੱਸੇ ਤੇ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ lal khammne nu 7.5 ganna de ke khabbe gutna ban li 11.5 rupiyan de chawal tin veer var kiran de paun nu khawan da karde hai prabandh te tenu gussa auna ho je band pher manne ki babeyan nu ik hor tenu raj di gal das diye ਨੋ ਕਿਵੇਂ ਪਤਾ ਮੇਰੇ ਮੇਤੇ ਚ ਗਰਮੀ ਆ ਬੱਚਾ ਬਾਬੇ ਸਭ ਜਾਣੀ ਜਾਣ ਨੇ ਉਪਰੋਂ ਕਾਸ਼ਬਣੀ ਹੋ ਜਾਂਦੀ ਆ ਕਿਸਮਤ ਵਾਲੀਆਂ ਭਾਗਾ ਵਾਲੀਆਂ ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ ਮੰਗ ਲੈ ਜੋ ਮੰਗਣਾ ਬੱਚਾ ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ ਤੜ चलो मैं ਤੁਹਾਡੀ ਸਾਰੀਆਂ ਗੱਲਾਂ ਮੰਨ ਲੈਂਦੀ ਆ ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਆ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ ਉਹਦਾ ਵੀ ਕਰ ਦਿਆਂਗੇ ਲਾਜ ਸੁਖ ਲੱਗੂਗੀ 550 ਰੁਪਇਆ ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ ਤੇਰਾ ਬਾਹਰਲਾ ਕੰਮ ਵੀ ਕਰਾ ਦੇਾਂਗੇ ਫਤਿਹ 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ 5.5 ਦੋ ਸਲਾਈਆਂ ਤੇਰਾ ਮੰਤਾ ਮੈਂ ਜਾਉਂਗੀ ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ 750 ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟ੍ਰਾਂਟੋ ਬੈਠੀ ਯਾਦ ਕਰਾਂਗੀ ਬਾਬਿਆਂ ਨੂੰ ਪਰ ਬਾਬਾ ਜੀ ਮੈਨੂੰ ਗੱਲ ਦੱਸੋ ਮੈਂ ਤੁਹਾਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਆ ਕੋਈ ਨਾ ਚੇਲੀਏ ਦਾ पैसे ਦਾ ਮਾਰ ਨਹੀਂ ਕਈਦਾ ਕੁੜੀ ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾ ਬੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਚਲੋ ਠੀਕ ਹੈ ਇੱਕ ਗੱਲ ਹੋਰ ਮੈਂ ਨਾ ਲਮ ਅੱਜ ਕਰਨਾ ਚਾਹੁੰਨੀ ਆ ਉਹਦੇ ਲਈ ਤੁਸੀਂ ਕੁਝ ਕਰ ਸਕਦੇ ਹੋ ਸਵਾ 1100 ਰੁਪਇਆ ਤੇ ਲਾਲ ਚੁੰਨੀ ਸਵਾਮੀ ਨਸਰਾਣੇ ਦੇ ਸੱਜੇ ਪਾਸੇ ਰੱਖ ਕੇ ਸੌਂ ਜਾ ਕਰੀ ਪ੍ਰੇਮ ਬੂਟੀ ਦਾ ਇੱਕ ਇੱਕ ਪੱਤਾ ਬਾਲ ਬੌਂਦੀ ਬੌਂਦੀ ਸਿਰ ਤੋਂ ਵਾਰ ਕੇ ਅੱਗ 'ਚ ਸਾੜਦੀ ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋ ਜਾਊ ਪ੍ਰਬੰਧ ਪੂਰੇ 51 ਦਿਨਾਂ ਬਾਅਦ ਪਾ ਏ ਕੰਬੀ ਤੇਰਾ ਹੋ ਜੂ ਚੇਲੀਏ ਤੈਨੂੰ ਦੇਵਾਂਗੇ ਵਿਦਿਆ विद्या बूटी 101 ਪੱਤੇ ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ ਇੱਕ ਇੱਕ ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ ਚ ਰੱਖ ਲਈ ਵਿਦਿਆ ਦੇਵੀ ਤੇਰਾ ਫੜੂਗੀ ਹੈਂਡ ਹਾਈਲਾਈਟ ਚ ਦਵਾ ਦਈਏ ਸਾਢੇ 7 ਪੈਂਟ ਵਿਦਿਆ ਬੂਟੀ ਦੇ 7 ਪੱਤੇ ਨੂੰ ਕੱਚੀ ਲੱਸੀ ਚ ਘੋਲ ਕੇ ਪੀ ਜਾ ਘਰੇ ਆਊਗਾ ਵੀ ਜਾ ਪੂਰੇ ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ ਜੈ ਜੈ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰਲਾ ਸੇਵ ਤੇਰੀਆਂ ਹੋਰ ਵੀ ਸੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ ਉਹਨਾਂ ਨੂੰ ਕਲਾ ਕੇ ਤਿਆਰੀਆਂ ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦਾ ਮਰਜੀ ਕਰਾ ਦੀ ਗੱਲ ਤੇ ਕੱਢ ਦੇਾਂਗੇ ਉਹਨਾਂ ਦੇ ਦੁੱਖਾਂ